ਸਦਮੂਸੇ ਯਾਰ ਇੰਟਰਸਟ 뮤জিਕ ਸਤ ਦਾ ਤੋਰ ਤੇ ਰੇ ਦੀਆਂ ਕਰ ਤੇ ਉਹ ਹੋ ਰੇ ਹੁਣੀ ਨਦੀਆਂ ਮੰਦੀਆਂ ਪਾਣੀਆਂ ਚੱਟਦਾ ਪਾਸੇ ਸਾਰੇ ਰਾਤਾਂ ਨੂੰ ਚੰਨ ਨੇ ਕੱਤਾ ਕੰਪਰੂ ਹੇ ਯਾਰ ਗਾਇਦੀ ਦੁਨੀਆ ਯਾਰਾਂ ਨੂੰ ਓ ਉੱਚੀ ਹੈ ਜੱਟ ਦੀ ਅਕਤ ਦੇ ਪਲੇਖੇ ਸਾਰੇ ਓ ਜੱਟ ਦੇ ਬੋਲੇ ਓ ਜੋ ਫਰਤ ਨਾਲੀ ਵਾਰੇ ਓ ਜੱਟ ਦੇ ਬੋਲੀ ਓ